ਨਵੇਂ ਨਵੇਂ ਲੋਕ ਮਿਲਦੇ ਆ ਕਹਿੰਦੇ ਦਿਲ ਬਹੁਤ ਸਾਫ ਹੈ ਜੱਟਾ ਤੇਰਾ ਮੈਂ ਕਿਹਾ ਸਾਲਾ ਇੱਥੇ ਤਾਂ ਮਾਰ ਖਾਂਦੇ ਆ ਹੁੰਦਾ ਜਿਤ